ਹਾਂਜੀ ਅਸੀਂ ਨਾ ਮੱਤੇਵਾੜੇ ਜੰਗਲ 'ਚ ਖੜੇ ਆ। ਇਹ ਕਹਿਣ ਨੂੰ ਜੰਗਲ ਆ 2301 ਏਕੜ ਪੈਲੀ ਆ। ਜੇ ਜੰਗਲ ਆ। ਪਰ ਇੱਕ ਤੁਹਾਨੂੰ ਦਿਖਾਉਣੀ ਆ ਚੀਜ਼ ਆ ਤੁਸੀਂ ਦੇਖੋਗੇ ਕਿ ਜੰਗਲ ਜੰਗਲ ਤਾਂ ਰਹੀ ਹੀ ਨਹੀਂ ਤਾਂ ਹੁਣ ਇੱਥੇ ਆਪ ਮਹਾਰੇ ਨਾ ੱਲੀਆਂ ਪਹਾੜੀ ਕਿਕਰਾਂ ਹੋ ਗਈਆਂ। ਦਿਖਾ ਵੀ ਦੇ ਇੱਧਰ ਮੜਾ ਮੱਕਾ। ਪਹਾੜੀ ਕਿਕਰਾਂ ਨੇ। ਇੱਥੇ ਕੋਈ ਵੀ ਰਵਾਇਤੀ ਰੁੱਖ ਜਿਵੇਂ ਜੰਗਲਾਂ 'ਚ ਹੁੰਦੇ ਨੇ ਪਿੱਪਲ, ਬੋੜ, ਨਿੰਮਾ ਉਹਤ ਬੇਰੀਆਂ ਟਾਲੀਆਂ ਜਿਵੇਂ ਰਬਤੀ ਤੇ ਜੰਗਲ ਉਹਨਾਂ ਨਾਲ ਪੈਂਦਾ ਹੁਣ ਇਥੇ ਉਹ ਤਾਂ ਲਗਾਤਾਰ ਇਹ ਦੱਸਿਆ ਬਾਈ ਨੇ ਕਿ ਆਇਓ ਰਿਹਾ ਹੈ ਬਾਈ ਰਿਹਾ ਕੈ ਵਾਰੀ ਲੱਗ ਗਿਆ ਸਾਰੇ ਰਾਤ ਜਿਹੜੇ ਮੀਂਹ ਪੈ ਗਿਆ ਬਾਕੀ ਦਾ ਮੁੜ ਮੋਟਰਾਂ ਲੱਗੀਆਂ ਇਸ ਸਾਲ ਉੱਚੇ ਕੋਈ ਦਾਤ ਹੋ ਜਾਵੇ ਠੀਕ ਹੈ ਨਹੀਂ ਤਾਂ ਫਿਰ ਹੁਣ ਆ ਲਈ ਦੇ ਹਿਸਾਬ ਨਾਲ ਗਏ ਪਤਾ ਨਹੀਂ ਕਿੰਨੇ ਨਹੀਂ ਪਤਾ ਨਹੀਂ ਪੰਜਾਬ 60 ਲੱਖ ਬੂਟਾ ਹਾਂ ਪੰਜਾਬ 'ਚ ਕਹਿੰਦੇ ਸੀ ਪੰਜਾਬ 'ਚ ਕਹਿੰਦੇ ਅਸੀਂ 50 ਤੋਂ 60 ਲੱਖ ਬੂਟਾ ਅਸੀਂ ਨਵਾਂ ਰੁੱਖ ਲਾ ਰਹੇ ਹਾਂ ਪਰ ਇਹ ਲਾ ਕੇ ਐਲਾਨ ਕਰਦੇ ਨੇ ਜਾਂ ਉੱਥੇ ਨਰਸਰੀਆਂ ਚੋਂ ਚੁਕਾ ਦੇਣੇ ਪੰਚਾਇਤਾਂ ਨੂੰ ਜਾਂ ਇੱਕ ਵਾਰੀ ਆਹੀ ਆਹੀ ਵੀਰਾਂ ਵਾਲੀ ਗੱਲ ਕੇਰ ਮੁੜ ਕੇ ਲਾ ਦਿੰਦੇ ਆ ਸਾਹਮਦਾ ਕੋਈ ਵੀ ਨਹੀਂ ਹੁਣ ਪੂਰੇ ਮੱਤੇਵਾੜੇ ਦੇ ਜੰਗਲ ਦੇ ਵਿੱਚ ਕੋਈ ਤੁਸ ਨੂੰ ਪ੍ਰਾਤਨ ਰੋਖ ਨਹੀਂ ਦਿਖੂਗਾ ਸਾਰੇ ਖਤਮ ਹੋ ਚੁੱਕਿਆ ਸੁੱਕ ਚੁੱਕਿਆ ਵੱਢੇ ਜਾ ਚੁੱਕਿਆ ਤੇ ਇੱਥੇ ਸਿਰਫ ਰਹਿ ਗਈਆਂ ਇਕਲੀਆਂ ਪਹਾੜੀ ਕਿਹੜਾਈ ਵੀ ਆਪੇ ਹੋਈਆਂ ਹੋਈਆਂ ਨੇ ਇਲਾਈਆਂ ਨਹੀਂ ਆਪੀ ਹੋਈਆਂ ਨੇ ਅਸਲ ਇੱਕ ਤੁਸ ਨੂੰ ਹੋਰ ਗੱਲ ਹੁਣ ਬੜਾਈ ਹੋ ਰਹੀ ਆ ਦਰਖਤਾਂ ਦੀ ਸੁੱਕੇ ਦਰਖਤ ਨੇ ਉਹਨਾਂ ਨੂੰ ਵੱਢਣਾ ਪਰ ਸੁੱਕਿਆਂ ਦੀ ਆੜ ਦੇ ਵਿੱਚ ਹਰੇ ਵੱਢੀ ਜਾਂਦੇ ਆ ਦੇਖ ਲਓ ਆ ਹਰਾ ਆ ਦਿਖਾ ਦੇ ਨੇੜੋਂ ਉਧਰ ਵੀ ਸਾਰੇ ਹਰੇ ਪਏ ਕੀ ਸਰਕਾਰ ਇਹਦੀ ਜਾਂਚ ਕਰਾਊਗੀ ਉਹ ਬਈਲੇ ਬਸ ਵੀ ਕੀ ਆਓ ਉਧਰ ਵੀ ਦਿਖਾ ਦੇ ਸੁੱਕਾ ਤੇ ਹਰਾ ਤੁਹਾਨੂੰ ਆਪੇ ਪਤਾ ਲੱਗ ਜਾਣਾ ਪਹਿਲਾਂ ਸੁੱਕਾ ਆ ਦੇਖੋ ਇਹ ਹਰਾ ਇਹ ਹਰੇ ਨੇ ਆ ਸੁੱਕਾ ਵੀ ਦਿਖਾ ਉਹ ਵੱਡੇ ਰਿਆ ਉਹ ਸੁੱਕਾਗਾ ਉਹ ਸੁੱਕਾ ਤੇ ਹਰਾ ਵੱਡਿਆ ਪਿਆ ਤਣਕੀਏ ਦੀ ਜਾਂਚ ਹੋਊ ਸਰਕਾਰ ਦੀ ਜਿਵੇਂ ਆਪਾਂ ਦੇਖਿਆ ਕਿ ਸਾਧੂ ਸਿੰਘ ਧਰਮਸੋਧ ਤੇ ਵੀ ਇਲਜ਼ਾਮ ਲੱਗਿਆ ਸੀਗਾ ਉਹ ਵੀ ਜੰਗਲਾਤ ਮੰਤਰੀ ਰਹਾ ਕਿ 500 ਰੁਪਈਆ ਕਿੱਥੇ ਆ ਕਿਦੀ ਆਡੰਗ ਚੋਲੀ ਆ ਇਧਰੋਂ ਜੰਗਲ ਜਣਾ ਆਉਂਦੀ ਹੈ ਹੈ ਜੰਗਲ ਦੀ ਡੜ ਜਾਂਦੀ ਹੈ ਨਾ ਕਈ ਵੇਲੇ ਇਧਰ ਲਾਗੇ ਹੀ ਰੱਖੂਗਾ 500 ਰੁਪਈਆ ਕਹਿੰਦੇ ਇੱਕ ਰੁੱਖ ਦਾ ਉਹ ਲੈਂਦਾ ਸੀਦਾ ਸਾਧੂ ਸਿੰਘ ਧਰਮਸੋਤ ਨੇ ਹੋਸਰ ਇਹ ਜੰਗਲਾਂ ਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਲੱਖਾਂ ਦਰਖਤ ਕਟਾਤੇ ਹੋਣੇ ਆ ਇਹ ਗਲਤ ਮੰਨਣਯੋਗ ਆ ਵੀ 500 ਰੁਪਇਆ ਆ ਸਾਧੂ ਸਿੰਘ ਧਰਮਸੋਤ ਨੇ ਲਿਆ ਜੇ ਇੱਕ ਦਰਖਤ ਦਾ ਤਾਂ ਖਬਰ ਆ ਇਹ ਕਿੰਨੇ ਕੁ ਉਹਨੇ कि ਕੀ ਮੱਤੇ ਬਾੜੇ ਦੇ ਵਿੱਚ ਜੰਗਲ ਦੇ ਵਿੱਚ ਪੁਰਾਣੇ ਰੋਖੀ ਵੱਡੇ ਗਏ ਆ ਆ ਸੁੱਕੇ ਹੀ ਵੱਡੇ ਗਏ ਆ ਕੋਈ ਗਿੱਲਾ ਨਹੀਂ ਵੱਡਿਆ ਗਿਆ ਹਰਾਂ ਨਹੀਂ ਵੱਡਿਆ ਗਿਆ ਇੱਥੋਂ ਤਾਂ ਇਹੀ ਲੱਗਦਾ ਦੇਖ ਕੇ ਕਿ ਆ ਹਰੇ ਨੇ ਆ ਤੁਸੀਂ ਆਪੇ ਸਾਲ ਲਓ ਹਰੇ ਵੀ ਤੇ ਪਰੇ ਸੁੱਕੇ ਵੀ ਤੁਹਾਨੂੰ ਦਿਖਾ ਦਿੰਦੇ ਆ ਸੁੱਕੇ ਨੇ ਦਿਖਾਰਿਆਂ ਤੇ ਮਿਲਦੇ ਨਹੀਂ ਹੈਗੇ ਤਾਂ ਇਸ ਕਰਕੇ ਇੱਕ ਤਾਂ ਇਹ ਗੱਲ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਇਹਦੀ ਜਾਂਚ ਹੋਣੀ ਚਾਹੀਦੀ ਆ ਕਿ ਕੀ ਇੱਥੇ ਸੁੱਕੇ ਜਿਹੜੀ ਆਪਾਂ ਕਰਨੀ ਆ ਉਹ ਇਹ ਕਿ ਕੀ ਜੇ ਭਵੰਤਮਾਨ ਨੇ ਕੱਲ ਸਾਨੂੰ ਕਿਹਾ ਕਿ ਅਸੀਂ 50 ਲੱਖ ਰੁਪਏ ਲਾਉਣਾ ਪੰਜਾਬ ਦੇ ਵਿੱਚ ਕੀ ਇਹ ਜੰਗਲ ਚ ਲਾਇਆ ਜਾਊਗਾ ਕੀ ਕਾਮਜਾਬ ਕੀਤੇ ਜਾਣਗੇ ਕਿ ਕੱਲੇ ਲਵਾ ਕੇ ਉਦੋਂ ਬਾਅਦ ਪਸ਼ੂ ਖਾਜ ਗਿਆ ਪਾਣੀ ਨਾ ਪਿਆ ਆ ਸੁੱਕੇ ਨਾਲ ਮੱਚ ਗਿਆ ਜਾਂ ਵੱਧ ਪਾਣੀ ਨਾਲ ਮੱਚ ਗਿਆ ਉਹ ਉਹ ਤੇ ਕੋਈ ਮਦੀ ਗੌਰ ਹੋਊਗੀ ਉਹ ਪਾਲਿਆ ਜਾਊਗਾ ਸਵਾਲ ਤਾਂ ਇਹ ਆ ਲਾਉਣਾ ਸਵਾਲ ਨਹੀਂ ਲਾਦਣਾ ਬਹੁਤ ਸੌਖਾ ਇੱਕ ਦਿਨ ਦੇ ਵਿੱਚ ਲਾ ਕੇ ਤੁਸੀਂ 50000 ਭਾਵੇਂ ਲੱਖ ਰੁਪਏ ਲਾ ਦਿਓ ਦੱਬੀ ਚੱਲੋ ਟੋਏ ਪਟ ਪਟ ਕੇ ਉਦੋਂ ਬਾਅਦ ਅਗਲੇ ਦਿਨ ਕੌਣ ਆ देखता भी ਸੁੱਕਾ ਇੱਕ ਮੱਚ ਗਿਆ ਕਿ ਪੱਟ ਤਾ ਕਿਸੇ ਨੇ ਇਹ ਉਹ ਪਸ਼ੂ ਮੁੱਛ ਗਏ ਸਵਾਲ ਤਾਂ ਵੱਡਾ ਅਹਿਮ ਇਹ ਆ ਅੱਜ ਇਹ ਤੋਂ ਇਲਾਵਾ ਧੰਨਵਾਦ ਕਰਦੇ ਆ ਅੱਜ ਪੂਰੇ ਪੰਜਾਬ ਭਰ ਦੇ ਵਿੱਚੋਂ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਲੋਕ ਆਏ ਨੇ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਨੂੰ ਜਿਹੜੀ ਕਮੇਟੀ ਬਣੀ ਹੋਈ ਆ ਮੱਤੇਵਾੜਾ ਜੰਗਲ ਤੇ ਦੇਖਦੇ ਆ ਕੀ ਫੈਸਲਾ ਹੁੰਦਾ ਜੇ ਦਾ ਕੋਈ ਵਧੀਆ ਫੈਸਲਾ ਆਉਂਦਾ ਕਿ ਮੱਤੇਵਾੜਾ ਜੰਗਲ ਨਹੀਂ ਜੜਾ ਜਾਊਗਾ ਉੱਥੇ ਕੋਈ ਪਾਰਕ ਸਨਤ ਕੋਈ ਉਦਯੋਗ ਨਹੀਂ ਲਾਇਆ ਜਾਊਗਾ ਤਾਂ ਫਿਰ ਤਾਂ ਠੀਕ ਹੈ ਜੇ ਨਹੀਂ ਇਹ ਹੱਲ ਹੁੰਦਾ ਤਾਂ ਫਿਰ ਤਿਆਰ ਰਹੋ ਅਗਲਾ ਮੋਰਚਾ ਵੀ ਉਹਨਾਂ ਦੀ ਖਾਤਰ ਹੁਣ ਮੋਰਚੇ ਲਾ ਕੇ ਚਾਹੀਏ ਅਸੀਂ ਜੰਗਲ ਬਚਾਉਣੇ ਆ ਚਾਹੀਏ ਸਤਲਜ ਬਚਾਉਣਾ ਚਾਹੀਏ ਅਸੀਂ ਨਹਿਰਾਂ ਦੇ ਵਿੱਚ ਪੈ ਰਿਹਾ ਕਾਗਜ਼ਾਂ ਉਹ ਰੋਕਣਾ ਜਾਂ ਫਿਰ ਹੋਰ ਯੂਨੀਵਰਸਿਟੀ ਵਾਲੇ ਮਸਲੇ ਨੇ ਹੁਣ ਸਾਰੇ ਇਕੱਠੇ ਹੋ ਕੇ ਸੰਘਰਸ਼ਾਂ ਦੇ ਰਾਹੀਂ ਅਸੀਂ ਇਹ ਚੀਜ਼ਾਂ ਆਪਣੀਆਂ ਬਚਾ ਸਰਕਾਰਾਂ ਤੋਂ ਬਾਲੀਆਂ ਉਮੀਦਾਂ ਮੂਦਾਂ ਹੁਣ ਛੱਡ ਦਿਓ ਇਹ ਝਾਕ ਨਾ ਰੱਖਿਓ ਕਿ ਸਰਕਾਰਾਂ ਇਹ ਮਸਲੇ ਹੱਲ ਕਰਨਗੀਆਂ ਇੱਥੇ ਸਾਰੀ ਇੱਕੋ ਹੁੰਦੇ ਨੇ ਇਹ ਆਪਾਂ ਨੂੰ ਪਰੇਖੇ ਹੀ ਹੁੰਦਾ ਕਿ ਪਤਾ ਨਹੀਂ ਕੋਈ ਬਾੜੇ ਚੰਗੇ ਨੇ ਪੰਜਾਬ ਨੂੰ ਬਚਾ ਲੈਣਗੇ ਨਹੀਂ ਹੁਣ ਤਾਂ ਲੋਕ ਇਕੱਠੇ ਹੋਣਗੇ ਬਾਈ ਤਾਂ ਹੱਲ ਹੋਣਾ ਸੋ ਆਓ ਆਪਾਂ ਕੱਲ ਤੋਂ ਬਾਅਦ ਅਗਲੀ ਉਪਰੇਖਾ ਆਉਦੀ ਸੰਘਰਸ਼ ਦੀ ਕੀ ਹੋਣੀ ਹੈ ਉਹ ਕਿਵੇਂ ਲਿਖਣਗੇ ਇਹ ਆਪਾਂ ਨੂੰ ਕਮੇਟੀ ਸੱਦਾ ਦੇਊਗੀ ਤਾਂ ਫਿਰ ਅੱਜ ਜਿਵੇਂ ਹਜ਼ਾਰਾਂ ਪਹੁੰਚੇ ਆ ਜੇ ਪੱਕਾ ਮੋਰਚਾ ਲੱਗਦਾ ਬਾਈ ਰੋਸ ਤੋਂ ਬਾਅਦ ਇਹ ਨਾ ਇੱਥੇ ਭੱਜ ਕੇ ਨਾ ਜਾਇਓ ਜਿਵੇਂ ਦਿੱਲੀ ਮੋਰਚਾ ਲਾ ਕੇ ਰੱਖਿਆ ਐਂ ਲਾਉਣਾ ਪੈਣਾ ਬਚਣ ਕੀ ਹੋਣਾ को ਸਾਡੇ ਕੋਲ ਰਾਹ ਹੀ ਇੱਕ ਬਚਿਆ ਹੋਰ ਸਾਡੇ है ਇਹ ਤਾਂ ਹੈ ਨਹੀਂ ਵੀ ਸਾਡਾ ਕੋਈ ਫਰਿਆਦੀ ਐ ਇੱਥੇ ਕੋਈ ਦਰਦੀ ਐ ਪੰਜਾਬ ਦਾ ਉਹਦੇ ਕੋਲ ਦੁੱਖ ਰੋ ਲਾਂਗੇ ਉਹਦਾ ਗੱਲਾਂ ਉੱਡ ਅੱਡ ਗਈਆਂ ਹੁਣ ਇੱਥੇ ਕੋਈ ਬਾਹ ਫੜਨ ਨੂੰ ਤਿਆਰ ਨਹੀਂ ਕੋਈ ਇਹਨਾਂ ਚੀਜ਼ਾਂ ਬਾਰੇ ਸੋਚਣ ਨੂੰ ਤਿਆਰ ਨਹੀਂ ਚਾਹੇ ਮੱਤੇਵੰਦੇ ਦਾ ਜੰਗਲ ਐ ਚਾਹੇ ਸਤਰੋਜ ਦਾ ਹੋ ਰਿਹਾ ਪਲੀਤ ਪਾਣੀ ਐ ਚਾਹੇ ਹੋਰ ਸਾਡੇ ਅਸੀਂ ਕੱਲ ਵੀ ਇਹ ਸਾਰੀ ਗੱਲ ਮੁੱਖ ਮੰਤਰੀ ਨਾਲ ਮਿਲ ਕੇ ਸਾਂਝੀ ਕਰਕੇ ਆਏ ਆਂ ਦੇਖਦੇ ਆਂ ਉਹਨਾਂ ਦੀ ਨੀਤ ਕਿੰਨੀ ਕੁ ਸਾਫ਼ ਹੈ ਇਮਾਨਦਾਰੀ ਹੈ ਕੀ ਉਹ ਅਮਲ ਕਰਦੇ ਹੈ ਤੇ ਕੱਲਾ ਗੱਲਾਂ ਕਰਕੇ ਸਾਨੂੰ ਫੋਕੇ ਵਾਅਦੇ ਲਾ ਲਾ ਕੇ ਮੋੜਿਆ ਉਹਨਾਂ ਨੇ ਇਹ ਆਉਣ ਵਾਲੇ ਕੁਝ ਦਿਨਾਂ ਕੁਝ ਮਹੀਨਿਆਂ 'ਚ ਹੀ ਪਤਾ ਲੱਗ ਜੂਗਾ ਮਹੀਨੇ ਦੋ ਮਹੀਨਿਆਂ 'ਚ ਕਿ ਕੀ ਉਹਨਾਂ ਦੇ ਅਮਲ ਹੋਊਗਾ ਅਮਲ ਹੁੰਦਾ ਤਾਂ ਭਾਈ ਉਹਨਾਂ ਦਾ ਧੰਨਵਾਦ ਵੀ ਕਰਾਂਗੇ ਨਹੀਂ ਹੁੰਦਾ ਤਾਂ ਲੋਕਾਂ ਨੂੰ ਕਰਾਂ ਨੂੰ ਘੇਰ ਨੂੰ ਤਿਆਰ ਰਹੋ ਕਿਉਂਕਿ ਦੇਖੋ ਆਪਾਂ ਮੱਤੇ ਵੱਡਾ ਜੰਗਲ ਚ ਅਸੀਂ ਖੜੇ ਆਂ ਇੱਥੇ ਕਦੇ ਜਦੋਂ ਕਾਂਗਰਸ ਸਰਕਾਰ ਨੇ ਜ਼ਮੀਨ ਕਾਇਰ ਕੀਤੀ ਸੀਗੀ ਇੱਥੇ ਉਹਨਾਂ ਦਿਨਾਂ ਦੀ ਗੱਲ ਆ 220 ਦੀ ਗੱਲ ਆ ਕਿ ਇੱਥੇ ਆਪਣੀ ਜਿਹੜੀ ਉਹ گاਉਣ ਵਾਲੀ ਕੁੜੀ ਆ ਸਤਵਿੰਦਰ ਬਿੱਟੀ ਕਾਂਗਰਸ ਚ ਆ ਗਈ ਸੀਗੀ ਉਹਨੂੰ ਅਸੀਂ ਰਜਿਸਟਰੀਆਂ ਕਰਾਤੀਆਂ ਸੀਗੀਆਂ ਰਾਤ ਰਾਤ ਰਾਤ ਨੂੰ ਬਈ ਤਹਿਸੀਲ ਖਲਾਇ ਕੁਮੜੀ ਕੁਮ ਰਾਤ ਵਾਲੀ ਕੁਮ ਵਾਲੀ ਤਹਿਸੀਲ ਕੁਮਕਾਂ ਵਾਲੀ ਤਹਿਸੀਲ ਕਰਾ ਕੇ ਸੀ ਉਦੋਂ ਸਿੱਧੇ ਸੀਗੀ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੇ ਬੰਦੇ ਜਿਹੜੇ ਬੀਬਾ ਮਾਨੁਕੀਆਂ ਵਾਲੀ ਇੱਥੋਂ ਅਲਮੋਲ ਹੈ ਜਿਹੜੀ ਕੁੜੀ ਤੇ ਆਪਣਾ ਦੂਆ ਹਰਪਾਰ ਚੀਮੇ ਵਰਗੇ ਖੁਦ ਪਵੰਤ ਸਿੰਘ ਮਾਨ ਨੇ ਗੱਲ ਕਹੀ ਸੀ ਕਿ ਜੰਗਲ ਮੱਤੇ ਬਣਦਾ ਜਾੜ ਰਹੇ ਨੇ ਜ ਉਜੜਨ ਨਹੀਂ ਦੇਣਾ ਹੁਣ ਉਹਨਾਂ ਨੇ ਉਹ ਸਰਕਾਰ ਚ ਆ ਕੇ ਤਾਂ ਆਪਾਂ ਦੇਖਿਆ ਵਿਧਾਨ ਸਭਾ ਜਲਾਸ ਉਹਦੇ ਚ ਉਹਨਾਂ ਨੇ ਕਿਹਾ ਕਿ ਅਸੀਂ ਸੰਤ ਪਾਰਕ ਬਣਾ ਰਹੇ ਹਾਂ ਏਕੜ ਪੂਰੀ ਕਰਕੇ ਦੇਵਾਂਗੇ ਉੱਥੇ ਜਿਹੜੀ ਟੈਕਸਟਾਈਲ ਪਾਰਕ ਬਣਾ ਰਹੇ ਆ ਸਿੱਖ ਸਿੱਖ ਵਾਲਾ ਸਿੱਖ ਵਾਲਾ ਇੱਥੇ ਮੱਤੇਵਾੜਾ ਜੰਗਲ ਦੇ ਨਾਲ 1000 ਏਕੜ ਜਿਹੜੀ ਪਹਿਲਾ ਕੁਆਰ ਖੀਤੀ ਜ਼ਮੀਨ ਹੈ ਯਾਨੀ ਅੱਜ ਦੇਖੋ ਯਾਰ ਇਹੀ ਅੱਜ ਦਾ ਅਸਲ ਦੇਖੋ ਬਹੁਤ ਦੇ ਬੰਦੇ ਪੁੱਛਣਗੇ ਕਿ ਅੱਜ ਉਥੇ ਰੌਲਾ ਕੀ ਪਿਆ ਹੋ ਰੌਲਾ ਬਾਈ ਇਹ ਸੀ ਅੱਜ ਉੱਥੇ ਮੇਰਾ ਸਵਾਲ ਇਹ ਸੀਗਾ ਕਿ ਯਾਰ ਜਦੋਂ ਤਾਂ ਛੋਟੀ ਸਰਕਾਰ ਸੀ ਅੱਜ ਉਥੇ ਰਾਜਾ ਬੜਿੰਗ ਵੀ ਆਇਆ ਹੋਇਆ ਸੀ ਅੱਜ ਉਥੇ ਕਾਂਗਰਸ ਦੀ ਹੋਰ ਲੀਡਰਸ਼ਿਪ ਵੀ ਆਈ ਹੋਈ ਸੀ ਅੱਜ ਉਥੇ ਅਕਾਲੀਆਾਂ ਦੀ ਲੀਡਰਸ਼ਿਪ ਵੀ ਆਈ ਹੋਈ ਸੀਗੀ ਤਾ ਮੈਂ ਉਹਨੂੰ ਇਹੀ ਸਵਾਲ ਕੀਤਾ ਵੀ ਯਾਰ ਜਦੋਂ ਕੈਪਟਨ ਨੇ ਇਹ ਐਕਵਾਇਰ ਕੀਤੀ ਤੁਸੀਂ ਉਦੋਂ ਕਿਉਂ ਨਹੀਂ ਆ ਕੇ ਵਿਰੋਧ ਕੀਤਾ ਉਦੋਂ ਸਰਕਾਰ ਦਾ ਕਿਉਂ ਨਹੀਂ ਇਸ ਗੱਲ ਤੇ ਵਿਰੋਧ ਕੀਤਾ ਕਿ ਬਿਆਨ ਦਿੱਤਾ ਵੀ ਭਾਈ ਕੈਪਟਨ ਧੱਕਾ ਕਰ ਰਿਹਾ ਮੱਥੇਵੜ ਜੰਗਲ ਜਾਲ ਰਿਹਾ ਅੱਜ ਤੁਸੀਂ ਇੱਥੇ ਆ ਗਏ ਸਵਾਲ ਤਾਂ ਵੀ ਰਹੇ ਸੀ ਤੇ ਇਹੀ ਮੇਰਾ ਬਾਦਲਾ ਨੂੰ ਸਵਾਲ ਸੀ ਵੀ ਤੁਸੀਂ 20-25 ਸਾਲ ਰਾਜ ਕਰ ਲਿਆ ਪੰਜਾਬ ਦੇ ਵਿੱਚ ਪਿਛਲੇ 40 ਸਾਲ ਤੋਂ ਲੁਧਿਆਣੇ ਦੀ ਫੈਕਟਰੀਆਂ ਦਾ ਪਾਣੀ ਆ ਜਿਹੜਾ ਉਹ ਸਤਲੁਜ ਪੈ ਰਿਹਾ ਗਾਹਾਂ ਦਾ ਲੋਕ ਆ ਬੋਰ ਫਾਇਲ ਕਾ न ਸਰਫਰੀਦ ਕੋਟ ਦੇ ਲੋਕ ਆ ਕੈਂਸਰ ਨਾਲ ਜਮੀਨਾਂ ਤੱਕ ਨੂੰ ਕੈਂਸਰ ਹੋ ਗਿਆ ਪਸ਼ੂਆਂ ਪੰਛੀਆਂ ਜਾਨਵਰਾਂ ਤੱਕ ਨੂੰ ਕੈਂਸਰ ਹੋ ਗਿਆ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਅੱਜ ਤੁਹਾਨੂੰ ਪਤਾ ਹੈ ਕਿ ਇੱਥੇ ਇਹ ਮੈਨੂੰ ਮੁੱਦਾ ਬਣਾ ਕੇ ਸਰਕਾਰ ਨੂੰ ਘੇਰਨਾ ਇਹੀ ਕੁਛ ਹੁੰਦਾ ਆ ਪਿਛਲੇ 50 ਸਾਲ ਤੋਂ ਇਹੀ ਤਾਂ ਹੋਇਆ ਜੇ ਬਾਦਲ ਸੱਤਾ 'ਚ ਹੈ ਤਾਂ ਕਾਂਗਰਸੀ ਧਰਨੇ 'ਚ ਬੈਠੇ ਹੁੰਦੇ ਸੀ ਜੇ ਕਾਂਗਰਸੀ ਸੱਤਾ 'ਚ ਉਹ ਹੀ ਨੀਤੀਆਂ ਲਾਗੂ ਕਰਦੇ ਆ ਤਾਂ ਬਾਦਲ ਧਰਨੇ 'ਚ ਬੈਠੇ ਹੁੰਦੇ ਸੀ ਅੱਜ ਈਵਨ ਹਿੜਨੇ ਵੀ ਸਾਧੂ ਨੂੰ ਵੀ ਛੜਾਉਂਦੇ ਫਿਰਦੇ ਜੀ ਬਾਈ ਸਾਧੂ ਨੂੰ ਵੀ ਹਾਂ ਸਾਉ ਨੂੰ ਛੜਾਣਗੇ ਕੱਲੇ ਸਾਧੂ ਨੂੰ ਇਹ ਜਿੰਨੇ ਇਹਨਾਂ ਦੇ ਜਿੰਨੇ ਵੀ ਇਹਨਾਂ ਦੇ ਚੋਰ ਚਕਾਰੇ ਸੀਗੇ ਜਿਨ੍ਹਾਂ ਨੇ ਵੀ ਇੱਥੇ ਕੱਪੜੇ ਥੱਗੀਆਂ ਠੋਰੀਆਂ ਮਾਰੀਆਂ ਘਵਲੇ ਘਟਾਲੇ ਕੀਤੇ ਸਭ ਦੇ ਮਗਰ ਜਾਣਗੇ ਉਹ ਲਗਾਤਾਰ ਵੀ ਕਰਨ ਜਾਂਦੇ ਆ ਛੜਾਉਣ ਦੀ ਕੋਸ਼ਿਸ਼ ਵੀ ਕਰਨਗੇ ਇਹਨਾਂ ਨੂੰ ਪੰਜਾਬ ਨਾਲ ਥੋੜੀ ਕੋਈ ਲੈਣ ਦੇਣਾ ਤਾਂ ਇਸ ਕਰਕੇ ਬਾਈ ਆਹ ਗੱਲ ਬਹੁਤ ਜ਼ਰੂਰੀ ਆ ਕਿ ਹਰੇ ਵੱਡੇ ਗਏ ਨੇ ਸੁੱਕੇ ਵੱਡੇ ਗਏ ਨੇ ਇਦੀ ਜਾਂਚ ਹੋਣੀ ਬੜੀ ਜ਼ਰੂਰੀ ਹੈ ਪੰਜਾਬ ਦੇ ਮੁੱਖ ਮੰਤਰੀ ਭਾ ਜਨਮਾਨ ਨੂੰ ਕਹਿਣਾ ਚਾਹੁੰਦੇ ਕਿ ਇਹ ਜਾਂਚ ਬੜੀ ਕਰਾਉਣੀ ਬੜੀ ਜ਼ਰੂਰੀ ਹੈ ਤੇ ਆ ਜੰਗਲ 2300 ਏਕੜ ਆ ਜਿਹਦੇ ਵਿੱਚ ਭਾਈ ਕਿੰਨੇ 100 ਏਕੜ ਫਾਲੀ ਪਈ ਹੈ ਜਿਵੇਂ 800 ਏਕੜ ਜਿਹੜੀ ਸਪਾਰਟ 800 ਕਿਲਾ ਬਾਦਲਾਂ ਨੇ ਬਾਗ ਜਾੜਿਆ ਸੀ ਇੱਥੇ ਬਾਗ ਬਾਗ ਪਤਾ ਸੀ ਬਾਗ ਉੱਥੇ ਬਾਈ ਦੇ ਦੇਣ ਯੂਨੀਵਰਸਿਟੀ ਆਈ ਆਈਟੀ ਦੇਣ ਕੁਝ ਸੈਰਸਪਾਟਾ ਟੂਰਿਜ਼ਮ ਬਣਾ ਦੇਣਾ ਕੋਈ ਇਤਿਹਾਸਕ ਚੀਜ਼ ਬਣਾ ਦਿਓ ਜੇ ਇਦਾਂ ਦੀ ਕੋਈ ਇੰਡਸਟਰੀ ਲਾ ਕੇ ਸਾਡਾ ਆਣ ਭਵਿੱਖ ਖਰਾਬ ਮੇਰੀ ਗੱਲ ਸੁਣਾ ਉਹ ਲਾ ਦੇਣਗੇ کارਖਾਨਾ ਲਾ ਦੇਣਗੇ ਨੌਕਰੀ ਆਪਾਂ ਨੂੰ ਤਾਂ ਦੇਣੀ ਨਹੀਂ ਸਾਰਾ ਬਿਹਾਰ ਬੈਠਾ ਯੂਪੀ ਬੈਠਾ ਹਣ ਜ਼ਮੀਨਾਂ ਸਾਡੀਆਂ ਰੁਕੀ ਜਾਣ ਪਾਣੀ ਪੰਜਾਬੀ ਕਹਿਣੇ ਚ ਨਹੀਂ ਹੈਗਾ ਦੇ ਨੂੰ ਭਰਤੀ ਕਰੀ ਜਾਂਦੇ ਉਹੀ ਤਾਂ ਗੱਲ ਹੈ ਕਿ ਆਪਣੇ ਆਪ ਦੀ ਕਹੀ ਜਾਂਦੇ ਨੇ ਅਸਲ ਗੱਲ ਤਾਂ ਇਹ ਵੀ ਇਹਨਾਂ ਦੇ ਉਰੇ ਇਹਦੇ ਪ੍ਰੂਫ ਬਣਨੇ ਬੰਦ ਹੋ ਗਏ ਦੋ ਵਾਰ 55 55 ਕਰੋੜ ਕੰਨੇ ਬਣਾ ਦਾਂਗੇ ਚਾਰ ਪੰਜ ਮੁੰਡੇ ਤਾਂ ਇਹ ਸਾਥੇ ਮਾਰ ਦੇਣੇ ਹੁਣ ਜਿਹੜੇ ਇਥੋਂ ਦੇ ਆ ਐਮਐਲਏ ਆ ਲੁਧਿਆਣੇ ਵਾਲੇ ਆ ਆਮ ਆਦਮੀ ਜਿਹੜਾ ਲੋਕਲ ਏਰੀਆ ਦਾ ਉਹ ਤਾਂ ਹੈਗਾ ਮਤਲਬ ਅਗੇਂਸਟ ਇੰਡਸਟਰੀ ਤੇ ਜਿਹੜਾ ਦੂਸਰਾ ਕੈਡਰ ਆ ਉਹ ਜਿਹਨਾਂ ਨੇ ਪਾਸ ਕੀਤਾ ਉਹ ਫੇਵਰ ਚ ਤੇ ਹੈ ਹਮੁੰਡਿਆ ਸਾਹਿਬ ਦਾ ਕੋਈ ਹਜੇ ਸਟੈਂਡ ਨਹੀਂ ਹੈਗਾ ਉਹ ਦੇਖਣਗੇ ਇਹ ਦਿੱਲੀ ਤੋਂ ਕੀ ਫਰਮਾਨ ਆਉਂਦਾ ਹੈ ਹਾਂ ਕੇ ਲੈਂਦੇ ਨਾ ਫੈਲਾ ਜਿਹਦੇ ਜਿਹਦੇ ਕਾਲੀਆਂ ਦੀ ਸੀ ਜਿਹਦੇ ਕਾਲੀਆਂ ਕਾਂਗਰਸੀ ਧਰਨੇ ਕੀਤੀ ਆਮ ਆਨਵੀ ਮੰਗ ਲੈਂਦਾ ਮੈਂ ਸਾਡੀ ਗਲਤੀ ਸੀ ਕਿੱਥੇ ਕਿੱਥੇ ਮਾਫੀ ਮੰਗੋਗੇ ਆ ਰੋਡ ਦੇ ਪਿੱਛੇ ਪਾਣੀ ਕਿੰਨੀ ਵਾਰ ਕਰੋੜਾ ਰੁਪਏ ਖਾ ਗਏ ਮਾਫੀ ਤੋਂ ਤਾਂ ਗੱਲ ਸ਼ੁਰੂ ਮਾਫੀ ਮੰਗ ਕੇ ਗੱਲ ਸਟਾਰਟ ਕੀਤੀ ਹਾਂਜੀ ਹਾਂਜੀ ਮੈਂ ਇਹ ਗੱਲਾਂ ਜਿਹੜੇ ਹਲਕਾ ਸਾਹਨੇ ਵਾਲ ਜਿੰਨੇ ਐਮਐਲਏ ਬਣਦੇ ਆ ਉਹਨਾਂ ਦਾ ਰੋਟੀ ਟੋਕ ਟਾਕਾਂ ਤੋਂ ਚੱਲਦਾ ਉਹਨਾਂ ਦੇ ਮੁੰਡੀਆਂ ਦਾ ਵੀ ਇਹ ਉਹਨਾਂ ਨੂੰ ਕੋਈ ਲੋੜ ਨਹੀਂ ਜਾਂਦਾ ਪੈਸੇ ਆਪ ਜਾਨਣਗੇ ਅੱਟੀ ਪਰ ਤੇ ਨਾ ਇਸ ਹਫਤੇ ਚ ਕਟੂ ਕਟਾ 15 20 ਦਿਨਾਂ ਚ ਚਾਰ ਤੇ ਟਿਪਰ ਜਿਹੜੇ ਐਮ ਐਲ ਏ ਦੇ 17 ਟਨ ਤੇ 100 ਆ ਦੇਖ ਲਓ ਹੁਣ ਆਪਾਂ ਰਸਤੇ 'ਚ ਟਿਪਰ ਆ ਰਹੇ ਹਫਤੇ ਚਾਰ ਪੰਜ ਬੰਦ ਪਰਸੋਂ ਸੜਕ ਕਰਕੇ ਸਿਗਰੇ ਆ ਰਹੀ ਰੋਡ ਨੂੰ ਕੀਤਾ ਟਿੱਕਾ ਜਿਹੜਾ ਟਿਪਰਾਂ ਤੇ ਉਹਨੇ মিডিਆ ਦੇ ਸਾਹਮਣੇ ਕਿਹਾ ਵੀ ਮੈਂ ਅੱਜ ਇਹ ਰੋਡ ਦੀ ਮੁਰੰਮਤ ਆ ਉਹ ਸਾਰੇ ਆ ਦੇਖ ਲਓ ਹੁਣ ਅਸੀਂ ਮੰਗ ਕਰਦੇ ਜੇ ਟਿਪਰ ਚਲਾਣੇ ਕਿਸੇ ਦਾ ਰੋਜ਼ਗਾਰ ਜੁੜਿਆ ਵਾ ਰਾਤ ਦਾ ਟਾਈਮ ਰੱਖ ਦਿਓ 10 ਤੋਂ 6 ਦਿਨਕ ਸਾਰੀ ਸਰਵਿਸ ਲੋਕਾਂ ਨੂੰ ਸੋ ਅਸੀਂ ਇਹ ਇਹਦੀ ਪੜਤਾਲ ਹੋਣੀ ਚਾਹੀਦੀ ਹਰੇ ਤਾਂ ਨਹੀਂ ਵੱਡੇ ਗਏ ਆ ਸਾਰੇ ਹਰੇ ਦਰਾਖਤ ਨੇ ਸੁੱਕੇ ਵੀ ਦਿਖਾ ਦੇ ਤੇ ਹਰੇ ਦਿੰਦੇ ਆ ਭਾਈ ਆ ਦੇਖੋ ਨੇ ਆ ਵੀ ਉਹ ਪਿੱਛੇ ਵਾਲੇ ਹਰੇ ਨੇ ਆ ਵੱਢਣੇ ਨੇ ਆ ਸੁੱਕ ਗਏ ਆ ਪਸੋਣਾ ਇਹ ਕਹਿੰਦਾ ਭਈ ਇਹ ਜਾਜ ਡੀਡੀ ਬਾਅਦ ਵੀ ਰੱਬ ਨਾਲ ਗੱਲਾਂ ਵੀ ਫੋਨ ਮਾਰ ਦਿੰਦੇ ਹੁਣੇ ਮੈਨੂੰ ਲੱਗਦਾ ਵੀ ਇੰਨੇ ਕ ਪੈਸੇ ਨੇ ਜਿੰਨੇ ਬੂਟੇ ਸੁੱਕੇ ਨੇ ਪਿੱਛੇ ਵਾਲੇ ਸਾਰੇ ਹਰੇ ਨੇ ਵੱਡੇ ਜਾਣੇ ਆ 50 ਪਿੱਛੇ ਹੋਰ ਸੁੱਕ ਜਾਣੇ ਆ ਜਾਓ ਦਿਖਾ ਨਹੀਂ ਸੁੱਕੇ ਆ ਗਿੱਲੇ ਵੱਡੇ ਇਹਨਾਂ ਨੇ ਆ ਥੋੜੇ ਦਿਨ ਹੀ ਹੋਏ ਆ